ਸਿੱਧੇ ਕੀ ਦਾ ਟ੍ਰੈਪ ਸੀ ਸਤਿਗ੍ਰਿਹਾ ਜੀ ਮਿੱਤਰੋ ਕੀ ਹਾਲ ਚਾਲ ਆ ਕਰਦੇ ਆ ਨਵੇਂ ਵੀਡੀਓ ਦੀ ਸ਼ੁਰੂਆਤ ਤੇ ਮਾਤਾ ਜੀ ਨੂੰ ਆ ਗਿਆ ਫੋਨ ਮਾਤਾ ਜੀ ਕਰ ਰਹੀ ਨੇ ਗੱਲਾਂ ਮਾਤਾ ਨੂੰ ਇਹ ਨਹੀਂ ਪਤਾ ਅੱਛਾ ਇਹ ਕਿਥੇ ਪਹੁੰਚੀ বাস ਮੈਂ ਕਿੰਦਰ ਵਿੱਚ ਤੁਹਾਡੇ ਕੋਲ ਪਹੁੰਚ ਜਾਈ ਕੀ ਚੱਕਰ ਹੋਇਆ ਬਲੀਉਦੁੱਤ ਨਾਲ ਕਨੈਕਟ ਆਵਾਜ਼ ਆ ਗਈ ਬਹੁਤ ਘਟ ਹੋ ਗਿਆ ਰੇ ਤੇ ਵੀਡੀਓ ਕੋਪਟ ਅੱਜ ਕਿਹੜੇ ਪਰੌਂਠੇ ਬਣਾ ਕੇ ਦਿੱਤੇ ਹੋਰ ਹਾਂਜੀ ਆਲੂ ਵਾਲੇ ਪਰੌਂਠੇ ਖਾएंगे ਹਮ ਤੇਰੀ ਛੋਟੀ ਨੇ ਨਾਨ ਆਈ ਸੀ ਭਾਈ ਰਾਤ ਮੈਂ ਕੀਤੀ ਪਰ ਉਹ ਮੈਂ ਕੀਤੀ ਸੀ ਬੰਦ ਮਗ ਹੋਈ ਸੀਗੀ ਆ ਰੋਟੀ ਪਾਣੀ ਦੀ ਸੇਵਾ ਕੀਤੀ ਆ ਕਿਸੇ ਨੂੰ ਕੰਪਟਿੰਗ ਹੋ ਗਿਆ ਸੋ ਉੱਠ ਕੇ ਲੱਗੀ ਸੀ 70 ਬਰੇਡ ਵਾਲੀ ਨਹੀਂ ਸੇਵਾ ਲੋਣੀ ਕੀਤੀ ਨਾਲੇ ਅਸੀਂ ਉਹਦੀ ਜਾਨਕੁਮਾਇਆ ਮੇਲਾ ਨਾਲੇ ਮੇਲੇ ਚ ਕਰਾ ਕੇ ਦਿੱਤੀ ਸ਼ਾਪਿੰਗ ਤੇ ਨਾਲੇ ਸਾਡੀ ਕੁਆਕੋਚ ਨਾਲੇ ਅਸੀਂ ਖੁਸ਼ ਨਾਲੇ ਆਪਾਂ ਗ੍ਰਿੰਦਿਆ ਤੇ 베ਦੀ ਆ ਡੋਰ ਤੇ ਮੈਂ ਤਾਂ ਕਰਕੇ ਆ ਨਹੀਂ ਸਕਿਆ ਨਹੀਂ ਤਾਂ ਮੈਂ ਅੱਜ ਬਸੰਤ ਮਨਾਉਣੀ ਸੀਗੀ ਫਰੋਇਪਰ ਫਰੋਇਪਰ ਦੀ ਬਸੰਤ ਬਹੁਤ ਜ਼ਿਆਦਾ ਘੈਂਟ ਹੁੰਦੀ ਆ ਪਰ ਡਿਊ ਟੂ ਸਮ ਰੀਜ਼ਨ ਪਿਛਲੀ 20 ਆਪਣੇ ਬਸੰਦ ਦੇ ਉੱਤੇ ਪੂਰੀ ਧੁੰਦ ਸੀਗੀ ਧੁੱਪ ਨਹੀਂ ਜੀ ਨਿਕਲੀ ਤੇ ਐਦਕੀ ਵੀ ਧੁੰਦ ਦੇ ਵਿੱਚ ਜਿਹੜੀ ਧੁੱਪ ਨਹੀਂ ਨਿਕਲੀ ਆ ਤੇ ਤੁਹਾਨੂੰ ਮੈਂ ਬਾਹਰ ਦਾ ਮੋਲ ਭੁਖਾ ਦਿਨਾ ਮੇਰੇ ਵੀਰੋ ਆ ਜਾਓ ਤਾਂ ਤੁਸੀਂ ਦੇਖਿਆ ਕਿੰਨੀ ਧੁੰਦ ਹੈਗੀ ਬਾਹਰ ਤੇ ਧੁੱਪ ਨਹੀਂ ਨਿਕਲੀ ਤੇ ਚਲੋ ਕੋਈ ਨਹੀਂ ਦੇਖਦਿਆ ਥੋੜਾ ਟਾਈਮ ਰੁੱਕ ਕੇ ਆਪਾਂ ਸਾਰਾ ਕੁਝ ਲਈ ਬੈਠੇ ਆ ਡੋਰਾ ਪਤੰਗਾ ਪਦੂਗਾ ਸਾਰੀਆਂ ਕੁਝ ਬਾ ਧੁੱਪ ਨਿਕਲਣ ਦੀ ਦੇਰ ਆ ਤੇ ਮੁੜ ਕੇ ਆਪਾਂ ਡਾ ਦੇਣੀ ਆ ਮੇਰੇ ਵੀਰੋ ਜਨਤਾ ਕਰਕੇ ਇਕੱਠੀ ਤੇ ਨੂੰ ਧੁੰਦ ਬਹੁਤ ਆ ਤੇ ਮੈਂ ਤੁਹਾਨੂੰ ਘਰੇ ਜਾ ਕੇ ਮਿਲਦਾ ਹਾਂ ਜੀ ਢਾਓ ਪਰ ਮੇਰੇ ਮੁੰਡਾ ਨਾ ਅੱਕ ਛੇਤੀ ਜਾਂਦਾ ਇਤੋਂ ਨਾ ਪਤੰਗ ਨਹੀਂ ਉੜਦੀ ਸੀ ਤੇ ਤੋੜ ਨਾ ਦੇਂ ਕਿਤੇ ਹਾਂ ਤੋੜ ਨਾ ਦੇਂ ਕਿਤੇ ਆਪਣੀ ਨਾ ਪਤੰਗ ਨੂੰ ਕੀ ਚੱਕਰ ਆ ਤੇ ਚੱਕਰ ਨਹੀਂ ਢਾਉਣ ਦਾ ਵੱਲ ਨਹੀਂ ਆਉਂਦਾ ਤੈਨੂੰ ਸਵਾਰ ਕੇ ਦਾ ਪੁੰਜੇ ਬੰਨ ਖਾਏ ਦਿੱਤੇ ਉਹ ਅਸੀਂ ਪੁਰਾਣੇ ਜਵਾਨੇ ਚ ਢਾਉਂਦੇ ਹੁੰਦੇ ਸੀਗੇ ਹਣਾ ਇੱਕ ਇੱਕ ਮੀਟਰ ਦੇ ਨਾਲ ਪਿਛੇ ਰੀਵਨ ਡੰਗ ਦਿੰਦੇ ਹੁੰਦੇ ਸੀਗੇ ਜਦੋਂ ਇੱਕ ਇੱਕ ਮੀਟਰ ਦੇ ਰੀਵਨ ਤੇ ਆਪੇ ਪੱਜੇ ਜਾਂਦੇ ਸੀ ਉੱਡ ਗਈ ਓਏ ਬੰਦਾ ਅੱਕ ਜਾਂਦਾ ਮੇਰਾ ਪੁੱਤ ਅੱਕ ਜਾਂਦਾ ਆ ਗਈ ਮੰਮੀ ਦੀ ਹੋਰ ਮੰਮੀ ਦੀ ਨਿਗ੍ਹਾ ਲੱਗੀ ਪਤਾ ਕਿ ਬਾਡੀ ਛੱਲੇ ਆ ਗਈ ਨਹੀਂ ਨਹੀਂ ਢਾਵਾ ਢਾਡਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਯਾਰ ਨਾ ਅਸਾਂ ਤੇ ਨਾ ਸਾਸੂ ਬੰਦੀ ਬੰਨਣੀ ਆਉਂਦੇ ਤਲਾਵਾ ਉਹ ਵੇਖੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਨੂੰ ਨਹੀਂ ਬੰਨਣੀਆਂ ਆਉਂਦੀਆਂ ਤਲਾਵਾ ਤੇ ਤਲਾਵਾ ਦਾ ਕਰਕੇ ਜਿਹੜਾ ਪਤੰਗ ਕਦੇ ਇੱਕ ਪਾਸੇ ਚੱਲ ਜਾਂਦਾ ਕਦੇ ਦੂਜੇ ਪਾਸੇ ਚਲਾ ਜਾਂਦਾ ਹਾਂ ਤੁਸੀਂ ਦੱਸੋ ਇੱਕ ਸਾਰੇ ਨਾਲ ਕਮੈਂਟਾਂ ਚ ਗੱਲ ਦੱਸੋ ਮਾਤਾ ਕਹਿੰਦੀ ਪੂੰਜੇ ਪੂੰਜੇ ਪੂੰਜੇ ਪੂੰਜੇ ਅੱਜ ਕੱਲ ਮਾਡਰਨ ਪਤੰਗਾ ਪਤੰਗਾਂ ਦੇ ਪੂੰਜੇ ਨਹੀਂ ਲੱਗਦੇ ਚੱਲ ਭਾਈ ਤੁਸੀਂ ਵੀ ਪਾਪਾ ਜਦੋਂ ਮੰਮੀ ਤੁਸੀਂ ਡਾਉਂਦੇ ਸੀਗੇ ਪਤੰਗਾ ਉਦੋਂ ਤੁਸੀਂ ਪੂੰਜੇ ਪਾਉਂਦੇ ਹੁੰਦੇ ਸੀ ਨਾ ਔੜ डर ना तू सीढ़ियों नहीं तो काट जाऊंगी बप्पा जी काट मैं तेरी पतंग बप्पा जी उड़ती जाऊंगी डर ना तू सीढ़ियों नहीं तो काट जाऊंगी यार अपनी पतंग नहीं सही होगी यार ਉਹ ਨਾ ਕੁਛ ਨਹੀਂ ਹੈਗਾ। ਓ ਯਾਰ ਕੋ ਇੱਕ ਮਿੰਟ ਫੜੋ ਤਸਵੀਰ ਯਾਰ। ਹਾਲੋ ਨਹੀਂ ਹੁੰਦਾ। ਤੇ ਮੰਮੀ ਮੇਰੀ ਵੀਡੀਓ ਬਣਾਉਣ ਲੱਗੀ ਐ। ਸਮੈਡਾਉਣ ਲੱਗੇ ਪਤੰਗ। ਵੇਖ ਲੈ ਸਾਡਾ ਬਾਂਦਰ ਚੜ ਗਿਆ ਚੌਥੀ ਮੰਜ਼ਲ ਤੇ ਵੇਖ ਲੋ। ਹੈ? ਚੌਥੀ ਮੰਜ਼ਲ ਤੇ ਵੇਂਡਰ ਦਵੇ ਲੋ। ਓ ਤਾਂ ਸਮਾਨਾਂ ਚ ਗੁੱਡੀ ਡਾਉਣ ਲੱਗਾ ਹੋਣਾ। ਲੈ ਲੈ ਲੈ। ਕਵਾ ਕੇ ਬਣਾ ਪਿਆ ਡਾਲਾ ਪਾਈ ਡਾਲਾ ਥੱਲੇ ਨਾ ਡਿੱਗ ਪੀ ਮੈਂ ਮੁੰਡਿਆਂ ਬਚਾ ਕੇ ਰੱਖੀ ਵੀ ਥੱਲੇ ਨਾ ਡਿੱਗ ਕਿਤੇ ਚੌਥੀ ਮੰਜ਼ਲ ਆ ਓਏ ਐ ਨਹੀਂ ਡਿੱਗਦੇ ਲੈ ਪਤਾ ਥੋੜਾ ਲੱਗਦਾ ਕਿਤੇ ਕਹਿ ਦੇ ਮੈਂ ਸਿੰਪਲ ਧਰਤੀ ਤੇ ਤੁਰਿਆ ਫਿਰਦਾ ਮੈਂ ਚੌਥੀ ਮੰਜ਼ਲ ਚੜਿਆ ਬੈਠਾ ਰਹਿਲਾ ਹਾ ਕਾਉ ਚੋੜ-ਝੂੜ ਫੇਰੀ ਤੂੰ ਵੇਖੀ ਇਹੇ ਨਾ ਉੱਡੀ ਮੈਂ ਕੀ ਕਰੂੰਗਾ ਮੈਨੂੰ ਪਤਾ ਹੀ ਹੈ ਬਾਂਦਰ ਟਪੂਸੇ ਮਾਰਦਾ ਫਿਰਦਾ ਜਦੋਂ ਕਿਤੇ ਨਾ ਚੱਲੀ ਤਾਂ ਅੱਕ ਜੂਗਾ ਤੇ ਮਾਰੂਗਾ ਚਲਾ ਕੇ ਪਾੜ ਕੇ ਹੋ ਜਾਊਗੀ ਉਧਰ ਖੌਣ ਲੰਗਦਾ ਆਹ ਇੱਕ ਸਾਡਾ ਹੋ ਬਾਂਦਰ ਚੜਿਆ ਫਿਰਦਾ ਆਹ ਵੇਖ ਉਹ ਬਾਂਦਰ ਚੌਥੀ ਮੰਜ਼ਲ ਤੇ ਚੜਿਆ ਫਿਰਦਾ ਵੇਖ ਕਿ ਪਾਵੇ ਡੇਗੀ ਦੇਖ ਕਿ ਮਸਤੀ ਚੜੀ ਹੈ ਇਹਨਾਂ ਨੂੰ ਦੇਖ ਲੈ ਇੱਧਰ ਮੁਕਾਰ ਹੁਣ ਆਹ ਵੇਖ ਲੈ ਉਹਦੀ ਸ਼ਕਲ ਦੇਖ ਲੋ ਨਾਤੇ ਨਹੀਂ ਤੋਤੇ ਨਹੀਂ ਚੜ ਗਏ ਕੰਨਾਂ ਦੇ ਉੱਤੇ ਪੱਕੇ ਬਾਂਦਰ ਬਣੇ ਬੈਠੇ ਹੈ ਆਉਣੀਆਂ ਸੀ ਕਿ ਦੀਆਂ 4 ਆਉਂਦੀਆਂ 4 ਇੰਚ 4 1200 ਕੀ ਆ ਨੂੰ ਬਣਾਉਣਾ ਕੀ ਆ ਰਾਤ ਨੂੰ ਖਾਣ ਨੂੰ ਪੀਲੇ ਚੌਲ ਬਸਾਂ ਤੇ ਆ ਦੋਨਾਂ ਨੇ ਡਰੈਸਰ ਦੇਖੇ ਬਰਾਬਰ ਦੀਆਂ ਪਾਈਆਂ ਕਾਲੀਆਂ ਕਾਲੀਆਂ ਦੋਨਾਂ ਨੇ ਵੇਖ ਵੇ ਤੂੰ ਉਹਦੇ ਕੋਲ ਜਾ ਕੇ ਨਾਲ ਆਉਂਦੀ ਕਿਹੜਾ ਉੜਦੀ ਪਈ ਆ ਆ ਆ ਜਾ ਆਸਰਾ ਜੇ ਹੋ ਜੂਗਾ ਦੋਵਾਰ ਪਤੰਗ ਗੋੰਦੀ ਵੀ ਨਹੀਂ ਉੱਡਦੀ ਪੀ ਉਹ ਖਾਓ ਨਾ ਕਰਤਾ ਨਹੀਂ ਹੀ ਕੰਮ ਜਿਹੜੇ ਤੋਂ ਮੈਂ ਡਰਦੀ ਸੀ ਆ ਕਰਤਾ ਇਹੀ ਕੰਮ ਜੀ ਤੇ ਡਰਦੀ ਸੀ ਅਮ ਮਾਰੀ ਪਾੜ ਕੇ ਪਰੇ ਵਾ ਵਾ ਲੈ ਮੇਰਾ ਪੱਛੀ ਤੀ ਦਾ ਨੁਕਸਾਨ ਕਰਤਾ ओके ਲੈ ਆ ਗਈ ਉੱਡ ਗਈ ਉੱਡ ਗਈ ਪਤੰਗ ਲੈ ਆ ਦੇ ਮਿਹਰਬਾਨੀ ਵੇਖਿਆ ਭਰਾ ਸਾਡੇ ਨੇ ਪਤੰਗ ਦਿੱਤੀ ਨਾਲ ਦੀ ਨਾਲ ਤੂੰ ਦਾਪਾ ਤਾਂ ਅੱਜ ਬਸੰਤ ਦੇ ਕਰਕੇ ਆਪਾਂ ਜਵਾਂ ਨਹੀਂ ਨਾਤੇ ਤੇ ਉਦੋਂ ਦੇ ਸਵੇਰ ਦੇ ਜਿਹੜੇ ਹੈਗੇ ਆਪਾ ਪਤੰਗ ਵੱਡਣਾ ਵਾ ਸਤਾਦ ਉੱਚੀ ਬੋਲ ਕੇ ਦੱਸ ਕਿੰਨੇ ਵੱਡੇ ਗਏ 2 3 ਵੱਡਦੇ ਆਪਾਂ ਤੇ ਹੈਗਾ ਕੱਲਾ ਵਾ ਵੀਡੀਓ ਤਾਂ ਕਰਕੇ ਬਣਦੀ ਨਹੀਂ ਪਈ ਪ੍ਰੋਪਰ ਤੇ ਮੰਮੀ ਉਧਰ ਗੱਲ ਕਰੀ ਜਾਂਦੇ ਥੱਲੇ ਤੇ ਜੇ ਹੁਣ ਪੇਚਾ ਲੱਗਦਾ ਤਾਂ ਮੈਂ ਤੁਹਾਨੂੰ ਵਿਖਾਉਂਗਾ ਬਾਕੀ ਜਿਵੇਂ ਅਣ ਸ਼ਾਮ ਹੋ ਗਈ ਜਿਹੜਾ ਇੱਕ ਗੁੱਡਾ ਸਾਡਾ ਬਚਿਆ ਉਹ ਅਸੀਂ ਥੱਲੇ ਲਾਈ ਜੰਨੇ ਆ ਤੇ ਇਧਰ ਪਰਦਾ ਪ੍ਰਧਾਨ ਲਾਈ ਜਾਂਦਾ ਪੇਚਾ ਦੱਸ ਕਿਵੇਂ ਲੱਗਿਆ ਸੀ ਜਿਹੜਾ ਪਤੰਗ ਖਿੱਚ ਕੇ ਲਿਆਂਦੇ ਆ ਆ ਪੰਜ ਪਤੰਗ ਆ ਪਤੰਗ ਸਾਡਾ ਆਵਦਾ ਇਹ ਅਸੀਂ ਪਤੰਗ ਖਿੱਚ ਕੇ ਲਿਆਂਦਾ ਵਾ ਉਹ ਬੇਲੀ ਸਾਡੀ ਵੱਡੇ ਆਇਆ ਪਤੰਗ ਤੇ ਅਸੀਂ ਤਿੰਨੇ ਗੁੱਡੇ ਲੈ ਕੇ ਆਏ ਆ ਹਨਾ ਦੋ ਆਪਣੇ ਸੀ ਇੱਕ ਆਉਂਦਾ ਸੀਗਾ ਇਹ ਉਸੇ ਦਾ ਹੀ ਉੱਡਿਆ ਡਾਈ ਜਾਂਨੇ ਆ ਅਸੀਂ ਤਾ ਮੇਰੇ ਵੀਰਿਓ ਮੋਟਰਸਾਈਕਲ ਖੜੇ ਆ ਤਿੰਨੇ ਹੀ ਖੜੇ ਆ ਸਾਰੇ ਆਨ ਫੋਰ ਸੇਲ ਲੈ ਜਾਓ 10-10 ਰੁਪਏ ਚ 10-10 ਰੁਪਏ ਚ ਕਿਹੜਾ ਲੈਣਾ ਪਾਲਸਰ ਲੈਣਾ ਸਪਲੈਂਡਰ ਲੈਣਾ ਕਿਹੜਾ ਲੈਣਾ ਲੈ ਜਾਓ ਚੱਲ ਚੰਗਾ ਬਾਏ ਟਾਟਾ ਓਏ ਬਾਏ ਟਾਟਾ ਉਹ ਪਤੰਗ ਪਾੜ ਜਾਣਾ ਮੈਂ ਉਥੋਂ ਖਿੱਚੀ ਨਾ